ਜਿਹੜੇ ਦਿੱਤੇ ਬਟੂਰੇ ਗਏ ਸਿਰ ਥੋੜਾ ਜਿਹਾ ਬਾਸ ਕੇ ਅੱਜ ਗੁਰੂ ਸਾਹਿਬ ਦੇ ਦਰਸ਼ਨ ਆਵਾਜ਼ ਤੇ ਥੋੜਾ ਜਿਹਾ ਤੁਸੀਂ ਇੱਧਰ ਆਇਓ ਥੋੜਾ ਜਿਹਾ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਜਿੱਦੀ ਜਿੰਨੀ ਨਿੰਦਾ ਕੀਤੀ ਜਾਵੇ ਉਹਦੀ ਘਟ ਹੈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ होसले मैं पूरे जबियानो अपील कर दें। कि थामा है, है, है। कि जिनियां भी धर्म संस्थावा है धार्मिक ادارے है धार्मिक संस्थावा है चाहे वो किसी भी धर्म ਨਾਲ रिलेटेड है उनों पूरा ध्यान रखा जावे हो सकदा है कि चुनाव करके कोई गलत एजेंसीयां गलत ताकत गलत रोल खेलने कोशिश कर रहीयां हों ਉਹਨਾਂ ਨੂੰ ਬੇਨਕਾਬ ਵੀ ਕੀਤਾ ਜਾਏਗਾ ਕਿ ਮੈਂ ਸੰਗਤਾਂ ਨੂੰ ਵੀ ਅਪੀਲ ਕਰਦਾ ਕਿ ਉਹ ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਣ ਗੁਰਦੁਆਰਿਆਂ ਦਾ ਧਿਆਨ ਰੱਖਣ ਮੰਦਰਾਂ ਦਾ ਧਿਆਨ ਰੱਖਣ ਧਾਰਮਿਕ ਹਮਾਰਾ ਧਿਆਨ ਰੱਖਣ ਤੇ ਆਪਸੀ ਸਤਿ ਭਾਵਨਾ ਤੇ ਪਿਆਰ ਤੇ ਬਾਈ ਜੀ ਦਾ ਫਾਲਸਾ ਸੀਰ ਸਾਹਿਬ ਕਪੂਰ ਸਾਹਿਬ ਭਾਈ ਮਜੀਦ ਸਿੰਘ ਨੇ ਆ ਗਿਆ ਜੀ 20 ਬੰਦੇ ਨੇ ਇਹੋ प्रोपर सेटअप होने है बेस की तह तक पहुंचने की पूरी कोशिश की जाएगी और पहुंचा जाएगा टाइमर टाइम पर करेंगे इस चीज की सेंसिटिविटी को देख के एक चीज को उसको देख के ई बात तुरंत किया है के सीधा इसी पूरी को करेंगे ये दी तक पहुंचा ठीक है सीएम साहब कोई कामयाबी मिली भी अलग कोई दोषी